ਚਲ ਬਾਈ ਤੂੰ ਬੋਲ ਤੇ ਬਾਰਾ ਮਸਤ ਹੈਲੋ ਹਾਂ ਬਾਈ ਤੇ ਆ ਠੀਕ ਆ ਮਾਣਾ ਸਕੂਲ ਹੈ ਚੱਲ ਵੜਦੇ ਆ ਆਦਰਯੋਗ <laughs> <laughs> ਆਲੇ ਹੁਣ ਆਪਾਂ ਜਸੂ ਦੇ ਘਰੇ ਜਾ ਗਏ ਆ ਯਾਰ ਬੈਗ ਤਾਂ ਪਹੁੰਚ ਲਿਆ ਹੁਣ ਲੱਭਣਾ ਬਣਾਉਣਾ ਹੈ ਜਾ ਫਾੜ ਤੋਂ ਕਰਨਾ ਸ਼ਰੀ ਗਾਣਾ ਦਰਾ ਮਾਟਰ ਮਾਟਰ ਕਹੂਗਾ ਹਾਂ ਹੈਗੇ ਆ ਹਾਂ ਚੱਲ ਯਾਰ ਇਤਨਾ ਬੁੱਲ ਗਏ ਭੱਲ ਗਏ ਯਾਰ ਜੋ ਆਕਾਂ ਨੂੰ ਲੈ ਕੇ ਆ ਤੇ ਜੱਸੂ ਦੇ ਘਰੇ ਵੀ ਜਾਣਾ ਅੱਜ ਹਾਂ ਜੱਸੂ ਦੇ ਘਰੇ ਵੀ ਜਾਣਾ ਅੱਜ ਜੱਸੂ ਨੂੰ ਲੈ ਕੇ ਜਾਣਾ ਯਾਰ ਜਾਦੀ ਉਹ ਓਏ ਉਹ ਦਰਬੇ ਕਾਉਂ ਰਾਇਆ ਰਸੂ ਓਏ ਰਸੂ ਓਏ ਆਂ ਭੂਖਿਆ ਪਾਣੀ ਨਾ ਦੇਈਆ ਤੁਮੋ ਤਾਪਦੇ ਯਾਰ ਮੈਂ ਚੱਲ ਫੜਿਆ ਰਾਈਂ ਜਾਂਦੇ ਹਾਂ ਪੁੱਤੀ ਬਾਕਾ ਨੂੰ ਸਾਧਦੇ ਓ ਇਤਵਾਕਣ ਸਭੀ ਓਏ ਓ ਬਿੰਦੇ ਓ ਬਿੰਦੇ ਓ ਭਾਈ ਓਏ ਓ ਭਾਈ ਓਏ ਚੱਲੋ ਚੱਲੋ ਅਕਾਉਂਟ ਕਰਾ ਦਤਾ ਕਿਉਂ ਹੋ ਰਿਹਾ ਚੱਲੋ ਚੱਲੋ ਬਈ ਅਜਾ ਪਾਪੀ ਲਹੂ ਨਾ ਆ ਹੋਰ ਰਪਾ ਜਰੀ ਨੂੰ ਵੀ ਸੱਤਣਾ ਯਾਰ ਔਰ ਲੋਟ ਆਈਏ ਔਰ ਸੋਈ ਤਮਿਆ ਹਾਏ ਔਰ ਈ ਦਾ ਆ ਨਾ ਓਏ ਕੰਮ ਔਰ ਅੱਜ ਹੀ ਪਹਿਲਾ ਕਿਟਾਂ ਨਹੀਂ ਇਹ ਪਤਾ ਆਪਣੇ ਕਿਟਾ ਰਕਟ ਹੈ ਲੈ ਰੋ ਦੇ ਆ ਕੇ ਨਹੀਂ ਆਇਆ ਮਰ ਬਾਤੀ ਤੂੰ ਵਾਦੀ ਤੇ ਆਉਂਦਾ ਏ ਲੈ ਆਉਣੀਆ ਕੰਮ ਤਾਂ ਪੂਰਾ ਅਮ ਗੀਨੇ ਅਮ ਗੀਨੇ ਕਰੇ ਆ ਮੈਂ ਅਮ ਗੀਨੇ ਕਰਦਾ ਜੀ ਅਮ ਗੀਨੇ ਦੇ ਨੋ ਨੋ ਅੰਪੁਰਾ ਤੇਰਾ ਬਾਈ ਬਾਰੇ ਬਾਤਾਂ ਨਹੀਂ ਕਰ ਲੋ ਜੇ ਤੋ ਵੀ ਕੋਈ ਮਾਤਲ ਤਾਂ ਕੋਤੜੀ ਮੂਰਤ ਤਾਂ ਬੜੀ ਫੀਤਾ ਪਾਉਂਦਾ ਸੋਣ ਕੇ ਆਪਣੇ ਤੇ ਵੀ ਹੋਰ ਵੀ ਮੇਰਾ ਤਾਂ ਮੇਰੇ ਪਾਪਾ ਕੋਲ ਤੇਰਾ ਪਾਪਾ ਕੋਲ ਇੰਗੋ ਜਬਾ ਬਾਈਲ ਤੋ 4 6 ਬੰਦ 6 ਹੁੰਦੇ ਹੈਗੇ ਜਿਹੜੇ ਨਹੀਂ ਆਉਂਦੇ ਉਹਨਾਂ ਤੇ ਸੁਨੇਹਾ ਲਾ ਲਓ ਨਾ ਆਉਣ ਨੂੰ ਕੋਈ ਨਾ ਕੋਈ ਆਦੂਰਾ ਆਉਂਦਾ ਹੋਇਆ ਜਾਣਾ ਚਾਹ ਵੀ ਬਣਾਇਆ ਜਾਂ ਹਮਪੁਰਾ ਅਨੰਤ ਸ਼ਾਇਦ ਤੁਹਾਨੂੰ ਅਗਲਾ ਡੰਡਾ ਲੈ ਗਈਆਂ ਚਲਾਈ ਚਾਲ ਇਹ ਪਹਿ ਕੰਮ ਇਹ ਬਿਆਹ ਹੈ ਸਵੇਰ ਨੂੰ ਕੋਸਾ ਪਾ ਲੈ ਰੋ ਬਾਹਰ ਨੂੰ ਕੀ ਕੁੱਟ ਕਰੀਏ ਕਰੇ ਬੈਕਗ੍ਰਾਉਂਡ ਲਾਇਆ फार्मर वाला बिल तक ही आ रहा है ਯਾ ਯਾ ਯਾ ਉਹ ਦੇਖੀ ਤੀਕ ਤਾਂ ਪਾਣੀ ਦੇ ਵਿੱਚ ਉਹ ਕੋਲੋਂ ਪਾਣੀ ਕਾਹਦਾ ਲੈ ਕੇ ਤਾ ਦੇ ਯਾ ਯਾਰ ਪਹਾੜੀ ਕੀ ਖਾਗ ਹੁੰਦਾ ਤਰ ਸਰਾ ਹੀ ਪਿਆਰ ਨਾਲ ਉਹ ਜਾਵਣਾ ਭਾਗਾ ਭਾਜ ਭੈਣ ਤੂੰ ਤਾਂ ਮਾਸਟਰ ਵੀ ਹੈ ਨਾ ਮੇਰਾ ਟੀਚਰ ਆ ਰਿਹਾ ਕੋਈ ਨਹੀਂ ਪੁੱਤ ਤੇਰੇ ਨਾਲ ਕਮੈਂਟ ਕਰ ਤੇ ਵੀ ਦੋ ਸੋ ਲਾਈਕ ਕਰ ਬਰੇ ਕਮੈਂਟ ਕਰ ਬਈ ਸ਼ੇਅਰ ਸਾਸੀ ਮਿਹਨਤ ਬਹੁਤ ਜ਼ਿਆਦਾ ਲੱਗਿਆ ਬਰੇ ਲੈ ਕਿੱਥੇ ਕਿੱਥੇ ਜਾਏ ਬਹੁਤ ਵਾਰ ਉਦੇ ਹੀ